ਸੁਮਾਤੇ ਮੁੰਡਾ ਕਰਿਆ ਫਿਆਰੀ ਫਿਰਾ ਮੌਤ ਨੂੰ ਵਿਆਹ ਕੇ ਮੁੰਡਾ ਹੋ ਗਿਆ ਵਿਦਾ ਕਲਮ ਬਰੁੱਦੀ ਨਾਲੇ ਤੇਜ ਆਸਿਰ ਬਣੇ ਜਾਂਦਾ ਜਾਂਦਾ ਬਹੁਤਿਆਰਾ ਹੋ ਗਿਆ ਪਿੱਛੇ ਮੇਰੇ ਬਹੁਤਸ ਹਲੇ ਲੈਣਗੇ ਰਵੰਦਨ ਹੀ ਆਲੀ ਗੱਲ ਮੁਸਾਦੀ ਪਰੂ ਹੋਊਗਾ ਵੈਖ ਵੈਖ ਦੂਨੀ ਅਨੁਮਾੜਾ ਹੋ ਗਿਆ બસ ਇਹ ਟੈਕ ਦੀ ਹੋ ਗਿਆ ਔਰ ਬੜੇ ਬੜੇ ਬੈਠੇ ਜਿਹੜੇ ਸਾਰੇ ਚੱਕਣੇ ਸਿੱਧੀ ਮੱਥਿਆਂ ਤੇ ਸਰਟੀਫਿਕੇਟ ਮਿਲੂਗੀ ਔਰ ਫੇਸ ਟੈਸਟ ਨਾਮ ਤੇ ਬੜਾਏਕ ਮਿਲੂਗੀ ਚੰਗਿਆਲੀ ਰਾਈਦੀ ਇੱਥੇ ਇੱਥੇ ਹੇਟ ਮਿਲੂਗੀ ਔਰ ਨਾਮ ਤੇ ਦੇ ਨਾਲ-ਨਾਲ ਕੋਤੇ ਇੱਥੇ ਹੇਟ ਮਿਲੂਗੀ hanu jede das de minne vich kaen lag pae re pyo ek gal samajhni on the hard and thok thok ke ve saale chatde kyon gaili lawn lagge munde vi genn te busy rehne lagya main vi genn te vairi ve kaun ch nakde katya khud te bharosa ik da rab te oh fakri mandir nal baitheya ni main kise de vi haath te dekh ani main ਕਿ ਰਾਹ ਪੈ ਗਾ ਦਾ ਜਵਾਬ ਅੱਕ ਲੱਗਦਾ ਕਦੇ ਆਉਦੀ ਹੀ ਰੇਟ ਮਿਲੂਗੀ ਆਫ ਹੈਸਟ ਇੱਥੇ ਫੈਕ ਮਿਲੂਗੀ ਮਿੱਤਰ ਆਦੇ ਨਾਮ ਤੇ ਬੜਾ ਇੱਕ ਮਿਲੂਗੀ ਚੰਗੇ ਆਲੀ ਰਹਿੰਦੀ ਇੱਥੇ 295 ਦੇ ਨਾਲ ਨਾਮ ਤੇ ਬੜਾ ਇੱਕ ਦੇ ਨਾਲ ਨਾਲ ਤੋਤੇ ਕਿ ਜੇ ਸਰਾਬ ਲਿਖਦਾ ਫਿਊਚਰ ਗੁਨੇ ਕਲਮੋਂ ਦੀ ਵੱਡੇ ਥਾਪ ਛੜ ਜਾਂਦੀ ਐ ਆ ਮੂਰੇ ਹੋਏ ਕਾਲ ਮੁੰਡਾ ਨਹੀਂ ਚੁੱਕਦਾ ਸੱਚ ਬੁੱਕਦਾ ਐ ਸੱਚ ਲਹੂ ਪੁੱਕਦਾ ਆ ਖੁਦ ਨੂੰ ਜੋ ਸਾਡੇ ਨਾਲੋਂ ਵੱਤ ਦੱਸਦੇ ਜਿੱਤੀ ਠੱਲੇ ਐ ਨੇਆਂ ਨੂੰ ਲਾ ਮਿੱਤਰ ਆਦੇ ਨਾਮ ਤੇ ਬੜਾ ਇੱਕ ਮਿਲੂਗੀ ਚੰਕਿਆਲੀ ਰਹਦੀ ਇੱਥੇ 295 ਤੇ ਨਾਲ ਨਾਲ ਕੋਤੇ ਇੱਥੇ ਹੇਟ ਮਿਲੂਗੀ ਆਹ ਦੁਨੀਆ ਤੋਂ ਅਖਰਾਈ ਬੁਲਾਈ ਨਾ ਹੋਣਗੇ ਹਾਲੀਵੁੱਡ ਤੱਕ ਨੇ ਇੱਕ ਬੁਲਾਈ ਬਹਣਗੇ ਆਹ ਹੱਦ ਤੇ ਅਮਾਨ ਕਰੇ ਝੋਕਿਆ ਨਹੀਂ ਮੈਂ ਇਹ ਦੁਜਰ ਗੀਤ ਨੇ ਟਰਾਈਟ ਪਰੂ ਹਟੜੇ ਗੱਡੀ ਹੋਗੀ ਹਨ ਤਾਰੀਆਂ ਦੁਨਾਰੀਆਂ ਨਾ ਲੱਦੀ ਹੋਗੀ ਆਏ ਨਹੀਂ ਤਾਂ ਚੋਪੜੇ ਨੇ ਜਾ ਕੇ ਠੋਕ ਰੇ ਵਾਇਰੀਆ ਦੀ ਹੁਣ ਕਿੱਥੇ ਰੇਟ ਹੋਗੀ ਵਾਇਲ ਫੁਲਾ ਹੁੰਦਾ ਕੀ ਮੈਂ ਦਸ ਖੂ ਬਲੀਏ ਬਿਨਾ ਗੱਲੋਂ ਅਰੇ चंगे ਰਹਿੰਦੀ ਇੱਥੇ 1095 ਤੇ ਨਾਲ ਨਾਲ ਪੁੱਤ ਇੱਥੇ ਹੇਟ ਮਿਲੂਗੀ ਪਰ ਆਜਨੀਤੀ ਗੰਦੀ ਚੀਜ਼ ਹੋਈ ਪਈ ਐ ਇਸ ਦਾ ਨਾਇਕ ਜਿੱਕਰ ਬਹੁਤੇ ਵਿਕਦੇ ਵਿਕਾਸ ਕਿੱਥੇ ਲਾਇਗਿਆ ਨਾ ਕਿਸੇ ਨੂੰ ਪਤਾ ਛੀਟ ਲਈ ਅੜਾਉਂਦੇ ਲੋਕ ਸੰਗ ਦੇਖਦੇ ਚੈਲਾ ਵਿੱਚ ਹੁੰਦੇ ਅੱਜ ਖਾਂਡ ਜਮੂਰੇ ਲਾ ਲਾ ਕੇ ਸੁੱਟਣੇ ਨਸ਼ਾ ਬੱਤਾ ਬੱਚਿਆਂ ਚ ਫੈਲ ਚ ਗਿਆ ਫਿਊਚਰ ਨਹੀਂ ਲੱਗਦੀ ਆ ਸੇਜ ਮਿਲੂਗੀ ਫੇਸ ਦਾ मिलूगी ਤੇ ਪੈਗ ਮਿਲੂਗੀ ਮਿੱਤਰ ਆਦੇ ਨਾਮ ਤੇ ਬੜਾਈਕ ਮਿਲੂਗੀ ਚੰਗੇ ਆਲੀ ਰੈਂਦੀ ਇੱਥੇ 295 ਤੇ ਨਾਲ ਨਾਲ ਪੁੱਤੇ ਇੱਥੇ ਹੇਟ ਮਿਲੂਗੀ